ਸਤਿ ਸ੍ਰੀ ਅਕਾਲ ਜੀ ਸਾਰੇ ਪੈਪਰਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ समाजिक ਇੱਕ ਸਮਾਜਿਕ ਮੁੱਦੇ ਤੇ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕੋਸ਼ਿਸ਼ ਕਰਨੀ ਕਿ ਇਸ ਵੀਡੀਓ ਨੂੰ ਪੂਰਾ ਸੁਣਨਾ ਤੇ ਸੁਣ ਕੇ ਸ਼ੇਅਰ ਜ਼ਰੂਰ ਕਰਨਾ ਗੱਲ ਕਰਨੀ ਹੈ ਕਿ ਜਿਹੜੇ ਅੱਜ ਸਾਡੇ ਰਿਸ਼ਤੇ ਜਿਹੜੇ ਸਾਡੇ ਰਿਸ਼ਤੇ ਟੁੱਟ ਰਹੇ ਨੇਗੇ ਜਿਹੜਾ ਜਦੋਂ ਕੁੜੀ ਮੁੰਡੇ ਦਾ ਜਿਹੜਾ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਜਿਹੜੇ ਰਿਸ਼ਤੇ ਟੁੱਟ ਰਹੇ ਨੇਗੇ ਜਿਹੜੇ ਡਿਵੋਰਸ ਹੋ ਰਹੇ ਨੇ ਤਲਾਕ ਹੋ ਰਹੇ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਵੀ ਇਹ ਹੁਣ ਅਸੀਂ ਆਪਾਂ ਲੱਖੇ ਬਾਈ ਨਾਲ ਜੁੜੇ ਹੋਇਆ ਜਦੋਂ ਅਸੀਂ ਉਹਦੇ ਘਰੇ ਜਾਂਦੇ ਆਂ ਜਾਣ ਸਾਰੇ ਅਸੀਂ ਇੱਕ ਚੀਜ਼ ਦੇਖਦੇ ਆਂ ਕਿ ਹਾਂ ਰੋਜ਼ ਮੈਨੂੰ ਲੱਗਦਾ ਸਵੇਰੇ ਹੇ ਦਿਨ ਚੜਿਆ ਨਹੀਂ ਹੁੰਦਾ 150 ਜਣਾ ਰੋਜ਼ ਉਹਦੇ ਘਰ ਬਾਰ ਮੂਰੇ ਖੜਾ ਹੁੰਦਾ ਉਹ ਕਿਹੜੇ ਕਿਹੜੇ ਕਮਾਲੇ ਸਭ ਤੋਂ ਜ਼ਿਆਦਾ ਕੁੜੀਆਂ ਮੁੰਡਿਆਂ ਦੇ ਵਿਆਹਾਂ ਦੇ ਰੌਲੇ ਨੇਗੇ ਕੋਈ ਕੁੜੀ ਨੂੰ ਤਲਾਕ ਦੇਣਾ ਚਾਹੁੰਦੀ ਆ ਕੋਈ ਮੁੰਡਾ ਕੁੜੀ ਨੂੰ ਛੱਡ ਕੇ ਭੱਜ ਗਿਆ ਕੁੜੀ ਮੁੰਡੇ ਨੂੰ ਛੱਡ ਕੇ ਭੱਜ ਗਈ ਦਾਜ ਦਹੇਜ ਦਾ ਰੌਲਾ ਜਾਂ ਆਪਸ ਆਪਸ ਦੇ ਜਿਹੜੇ ਘਰਾਂ ਦੇ ਵਿੱਚ ਕਲੇਸ਼ ਹੋ ਰਹੇ ਨੇ ਉਹਨਾਂ ਦੇ ਸਭ ਤੋਂ ਵੱਧ ਰੌਲੇ ਹੁੰਦੇ ਨੇਗੇ ਕੁੜੀ ਤੇ ਮੁੰਡੇ ਦੇ ਜਿਹੜੇ ਵਿਆਹ ਤੋਂ ਬਾਅਦ ਹੁੰਦੇ ਨੇਗੇ ਹੁਣ ਗੱਲ ਮੈਂ ਇੱਥੇ ਕਰਨੀ ਆ ਵੀ ਇਹ ਸਭ ਤੋਂ ਵੱਧ ਮੁੱਦੇ ਇਹ ਸਭ ਤੋਂ ਵੱਧ ਜਿਹੜੇ ਤਲਾਕ ਕਿਉਂ ਹੋ ਰਹੇ ਨੇ ਡਿਵੋਰਸ ਕਿਉਂ ਹੋ ਰਹੇ ਨੇਗੇ ਕੁੜੀਆਂ ਮੁੰਡਿਆਂ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਵਿਆਹ ਤੋਂ ਬਾਅਦ ਕਿਉਂ ਹੋ ਜਿਹੜੀ मैं ਗੱਲ ਕਰਾਂ ਕਿ ਤਲਾਕ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਜੇ ਤਲਾਕ ਦੀ ਗੱਲ ਕਰਾਂ ਵੀ ਤਲਾਕ ਕਿਉਂ ਹੁੰਦੇ ਨੇਗੇ ਕੁੜੀ ਮੁੰਡੇ ਦੇ ਵਿਆਹ ਤੋਂ ਬਾਅਦ ਜਿਹੜੀ ਲੜਾਈ ਕਿਉਂ ਹੁੰਦੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੁੱਖ ਕਾਰਨ ਹੈ ਲਵ ਮੈਰਿਜ ਜਿਹੜੇ ਲਵ ਮੈਰਿਜ ਕਰਾਉਂਦੇ ਨੇ ਲਵ ਮੈਰਿਜ ਆ ਸਭ ਤੋਂ ਵੱਡਾ ਜਿਹੜਾ ਕਾਰਨ ਬਣਿਆ ਹੋਇਆ ਜਦੋਂ ਅਸੀਂ ਲਵ ਮੈਰਿਜ ਕੋਈ ਮੁੰਡਾ ਕੁੜੀ ਕਰਾਉਂਦੇ ਨੇਗੇ ਜਿਹੜੇ ਸਾਡੇ ਰਿਸ਼ਤੇ ਹੁੰਦੇ ਨੇਗੇ ਜਿਹੜੇ ਸਾਡੇ ਜਿਹੜੇ ਅਸੀਂ ਰਿਸ਼ਤੇ ਕਰਦੇ ਆ ਸਾਡੇ ਕੋਈ ਮਾਮਾ ਕਰਾਉਂਦਾ ਸੀ ਕੋਈ ਭੂਆ ਕਰਾਉਂਦੀ ਸੀ ਕੋਈ ਫੁੱਫੜ ਕਰਾਉਂਦਾ ਸੀਗਾ ਕੋਈ ਚਾਚੇ ਤਾਏ ਐਵੇਂ ਰਿਸ਼ਤੇ ਹੁੰਦੇ ਸੀ ਜਿਹੜੇ ਅਸੀਂ ਰੇਂਜ ਮੈਰਿਜ ਕਹਿੰਦੇ ਆ ਉਹ ਸਾਡੇ ਰਿਸ਼ਤੇ ਹੁੰਦੇ ਸੀ ਉਹਨਾਂ ਦੇ ਵਿੱਚ ਜਦੋਂ ਕਲੇਸ਼ ਘਰਾਂ ਦੇ ਵਿੱਚ ਹੁੰਦਾ ਉਹ ਜਦੋਂ ਭਾਈ ਚਾਚਾ ਤਾ ਭੂਆ ਜਾਂ ਕੋਈ ਮਾਮਾ ਜਾਂ ਮਾਸਰੀ ਮਾਸੜ ਉਸ ਰਿਸ਼ਤੇ ਦੇ ਵਿੱਚ ਹੁੰਦੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਰਿਸ਼ਤੇਦਾਰੀ ਚ ਅੱਗੇ ਰਿਸ਼ਤਾ ਹੁੰਦਾ ਉਸ ਰਿਸ਼ਤੇ ਉਸ ਲੜਾਈ ਨੂੰ ਟਕਾ ਦਿੱਤਾ ਜਾਂਦਾ ਜਦੋਂ ਕਿ ਲਵ ਮੈਰਿਜ ਕਰਾਉਂਦੇ ਨੇਗੇ ਮੁੰਡਾ ਕੁੜੀ ਮਾਪੇ ਤੋਂ ਬਾਹਰ ਹੋ ਕੇ ਦੋਨਾਂ ਪਰਿਵਾਰਾਂ ਤੋਂ ਅਲੱਗ ਹੋ ਕੇ ਆਪਸ ਦੇ ਵਿੱਚ ਕਹਿੰਦੇ ਸਾਡਾ ਪਿਆਰ ਹੈ प्यार ਦੇ ਵਿੱਚ ਤੋਂ ਲਵ ਮੈਰਿਜ ਕਰਾਉਂਦੇ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਕਿ ਉਹਦੇ ਵਿੱਚ ਨਾ ਤਾਂ ਲੜਕਾ ਪਰਿਵਾਰ ਖੜਦਾ ਨਾ ਫਿਰ ਲੜਕੀ ਵਾਲਾ ਪਰਿਵਾਰ ਖੜਦਾ ਉਹਦੇ ਵਿੱਚ ਫਿਰ ਉਹ ਭਾਈ ਰਿਸ਼ਤੇ ਜਿਹੜੇ ਟੁੱਟ ਜਾਂਦੇ ਨੇਗੇ ਇਸ ਦੇ ਵਿੱਚ ਉਹਨਾਂ ਦੇ ਵਿੱਚ ਹੁੰਦਾ ਕੋਈ ਨਹੀਂ ਹੈਗਾ ਫਿਰ ਉਹਨਾਂ ਦਾ ਤਲਾਕ ਤੱਕਰ ਗੱਲਾਂ ਪਹੁੰਚਦੇ ਨੇਗੀਆਂ ਇਸ ਤੋਂ ਬਾਅਦ ਕਈਆਂ ਦੇ ਬੱਚੇ ਹੋ ਜਾਂਦੇ ਨੇ ਬੱਚੇ ਵੀ ਵਿਚਾਰੇ ਰੁੱਲ ਜਾਂਦੇ ਨੇ ਬੱਚਿਆਂ ਦਾ ਭਵਿੱਖ ਰੁੱਲ ਜਾਂਦਾ ਉਹ ਜਿਹੜਾ ਸਾਰਾ ਕੁਝ ਉਹ ਹੋ ਜਾਂਦਾ ਕਿ ਉੱਥੇ ਸਭ ਤੋਂ ਵੱਧ ਮੁੰਡੇ ਸਾਨੂੰ ਪਤਾ ਨਸ਼ੇ ਕਰਦੇ ਨੇ ਪਰ ਕਈ ਥਾਵਾਂ 'ਤੇ ਅੱਜ ਘੱਟ ਸਾਡੀਆਂ ਕੁੜੀਆਂ ਵੀ ਨਹੀਂ ਰਹੀਆਂ ਕੁੜੀਆਂ ਵੀ ਬਹੁਤ ਬਹੁਤ ਮਾਤਾਂ ਦੇ ਵਿੱਚ ਜਿਹੜਾ ਨਸ਼ਾ ਕਰ ਰਹੀਆਂ ਨੇਗੇ ਹੁਣ ਇਹ ਨਸ਼ਿਆਂ ਦੇ ਕਾਰਨ ਰਿਸ਼ਤੇ ਟੁੱਟ ਰਹੇ ਨੇਗੇ ਜੇ ਇੱਕ ਹੋਰ ਗੱਲ ਕਰੀਏ ਸਭ ਤੋਂ ਵੱਡੀ ਜਿਹੜੀ ਗੱਲ ਕਰੀਏ ਕਿ ਵਿਆਹ ਜਦੋਂ ਮੁੰਡੇ ਕੁੜੀ ਦਾ ਵਿਆਹ ਹੋ ਜਾਂਦਾ ਹੈ ਮੁੰਡਾ ਫਰਜ਼ ਕਰੋ ਕਿ ਮੁੰਡਾ ਫਰਜ਼ ਕਰੋ ਵਿਆਹ ਹੋਇਆ ਹੋਇਆ ਘਰੇ ਕੁੜੀ ਰਹਿ ਰਹੀ ਹੈ ਮੁੰਡਾ ਬਾਹਰ ਕਿਸੇ ਹੋਰ ਰਿਲੇਸ਼ਨ ਦੇ ਵਿੱਚ ਕੁੜੀ ਨਾਲ ਰਹਿ एक ਮੁੰਡਾ अपनी ਕਿਸੇ कुडी ਨੂੰ ਵਿਆਹ ਕੇ ਆਪਣੇ ਘਰੇ ਲਿਆ ਆਇਆ ਬੱਚੇ ਵੀ बच्चे ਗਏ ਬੱਚੇ ਹੋਣ ਤੋਂ ਬਾਅਦ ਵੀ ਜਿਹੜਾ ਬਾਹਰ ਜਾਂਦਾ ਉਹ ਦੁਨੀਆ ਦਾ ਸਭ ਤੋਂ ਘਟੀਆ ਇਨਸਾਨ ਹੈ ਬਹੁਤ ਬਾਹਰ ਜਿਹੜਾ ਜਨਾਨੀ ਦੇ ਨਾਲ ਕਈਆਂ ਮੈਂ ਇੱਕ ਗੱਲ ਦੇਖੀ ਆ ਪਿਛਲੇ ਦਿਨਾਂ केस ਵਿੱਚ ਅਸੀਂ ਕੇਸ ਇੱਕ ਦੇਖਿਆ ਕਿ ਇੱਕ ਕੇਸ ਦੇਖਿਆ ਇੱਕ ਕੁੜੀ ਨੂੰ ਚੰਗੀ ਤਰ੍ਹਾਂ ਪਤਾ ਵੀ ਮੁੰਡਾ ਵਿਆਹਾ ਉਹਨੂੰ ਕਿੰਨੇ ਟਾਂ ਦਾ ਰੱਖੀ ਵਟਾ ਪਰ ਕੁੜੀ ਨੂੰ ਇਹ ਚੀਜ਼ ਦਾ ਚੰਗੀ ਤਰ੍ਹਾਂ ਪਤਾ ਵੀ ਇਹ ਮੁੰਡਾ ਵਿਆਹਾ ਹੋਇਆ ਇਹਦੇ ਬੱਚੇ ਵੀ ਨੇਗੇ ਪਰ ਕੁੜੀ ਨੂੰ ਜਦੋਂ ਇਸ ਚੀਜ਼ ਦਾ ਪਤਾ ਹੈ ਕਿੱਥੇ ਤਾਂ ਕੁੜੀ ਦਾ ਫਰਜ਼ ਬਣਦਾ ਵੀ ਤੂੰ ਵਿਆਹਾ ਹੋਇਆ ਤੂੰ ਕਿਸੇ ਬਗਾਨੇ ਦੀ ਨੂੰ ਘਰੇ ਵਿਆਹ ਕੇ ਲਿਆ ਤੂੰ ਉਹਨੂੰ ਸਾਕਾ ਨੂੰ ਉਹਨੂੰ ਉਹਨੂੰ ਗਾਣਾ ਕੱਢੇ ਵੀ ਤੂੰ ਕਿਹਦਾ ਇਨਸਾਨ ਆ ਤੂੰ ਕਹਦਾ ਮਰਦਾ ਤੂੰ ਮਰਦ ਹੈ ਨਹੀਂਗਾ ਕੁੜੀ ਉਹਨੂੰ ਇਹ ਲਾਂਤ ਦੇਣ ਦੀ ਬਜਾਏ ਕੁੜੀ ਉਹਦੇ ਨਾਲ ਲੱਗ ਥਾਂ ਦੇ ਚੰਡੀਗੜ੍ਹ ਜਾ ਕੇ ਰਹਿੰਦੀ ਕਿਤੇ ਕਿਤੇ ਕਿਸੇ ਹੋਰ ਸਾਈਡ ਦੇ ਵਿੱਚ ਜਾ ਕੇ ਰਹਿੰਦੀ ਆ ਮੁੰਡੇ ਨੂੰ ਘਰੇ ਜਾਣ ਨਹੀਂ ਦਿੰਦੀ ਇਹ ਕੁੜੀਆਂ ਲਈ ਬਹੁਤ ਵੱਡੀ ਮਾੜੀ ਗੱਲ ਹੈ ਜਦੋਂ ਤੁਹਾਨੂੰ ਪਤਾ ਵੀ ਵਿਆਹ ਹੋਇਆ ਹੈ ਵਿਆਹ ਹੋਏ ਇਨਸਾਨ ਦੇ ਨਾਲ ਤੁਸੀਂ ਕਿਉਂ ਖੇ ਖਾਨੀ ਹੋ ਇਹ ਕੁੜੀਆਂ ਦੀ ਵੀ ਗੱਲ ਤੇ ਮੁੰਡਾ ਤੁਹਾਨੂੰ ਪਤਾ ਵੀ ਇਹਨਾਂ ਇਹ ਤਾਂ ਸਭ ਤੋਂ ਵੱਡੇ ਮਰਦ ਦੇ ਵਿੱਚ ਕਾਮ ਦੀ ਜਿਹੜੀ ਸਮੱਸਿਆ ਹੁੰਦੀ ਹੈ ਕਾਮ ਕਾਮ ਕਰਕੇ ਜਿਹੜੇ ਸਾਰਾ ਕੁਝ ਇਹ ਹੋ ਰਿਹਾ ਹੁਣ ਉਹਦੇ ਦਾ ਸਿਰ ਤੇ ਕਾਮ ਚੜਿਆ ਹੋਇਆ ਕੁੜੀਆਂ ਦਾ ਸਿੱਖ ਲੈਣ ਯਾਰ ਕੁੜੀਆਂ ਤਾਂ ਇੱਕ ਜਿਹੜੇ ਸਾਡੀਆਂ ਧੀਆਂ ਪੈਣਾ ਜਿਹੜੀਆਂ ਪੰਜਾਬੀ ਸਾਡੀਆਂ ਭੈਣਾਂ ਨਹੀਂ ਸਾਡੀਆਂ ਮਾਮਾ ਨੇ ਇਹ ਤਾਂ ਇੱਕ ਨੰਦ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਬਹੁਤ ਵੱਡਾ ਇਹਨਾਂ ਦਾ ਸਰਮੋਰ ਕੁੜੀਆਂ ਪੰਜਾਬਦਾਂ ਦਾ ਬਹੁਤ ਵੱਡਾ ਨਾਮ ਹੈ ਮਰਦ ਦਾ ਦਿਮਾਗ ਕੀ ਹੈ ਜੇ ਇਹ ਕੁੜੀਆਂ ਨੂੰ ਮੇਰੇ ਭੈਣਾਂ ਨੂੰ ਸਖਣੇ ਜਾਂਦੇ ਇੱਥੇ ਘੱਟ ਮੁੰਡੇ ਵੀ ਨਹੀਂ ਰਹੇ ਹੁਣ ਜੇ ਮੈਂ ਮੁੰਡਿਆਂ पता भी किसी ਜਦੋਂ ਪਤਾ ਹੈ ਵੀ ਕਿਸੇ ਦੀ ਕੁੜੀ ਪਈ ਧੀ ਭੈਣ ਵਿਆਹੀ ਗਈ ਵਿਆਹਣ ਤੋਂ ਬਾਅਦ कई ਮੁੰਡਿਆਂ ਦੀ ਆਦਤਾਂ ਹੁੰਦੀਆਂ ਨੇ ਗੀਆਂ ਮੁੰਡੇ ਜਦੋਂ ਭਾਈ ਵਿਆਹੇ ਗਏ ਮੁੰਡੇ ਫਿਰ ਬਾਅਦ ਚ ਕੀ ਕਰਦੇ ਨੇਗੇ ਉਹ ਕੁੜੀਆਂ ਬੈਈਆਂ ਹੋਈਆਂ ਨੂੰ ਉਹਨਾਂ ਦੇ ਨਾਲ ਸੰਬੰਧ ਬਣਾਉਣਾ ਚਾਹੁੰਦੇ ਨੇਗੇ ਉਹਨਾਂ ਨੂੰ ਉਹਨਾਂ ਨੂੰ ਪਿਆਰ ਦੇ ਚੱਕਰਾਂ 'ਚ ਫਸਾ ਲੈਂਦੇ ਨੇ ਪਤਾ ਨਹੀਂ ਇਹ ਕਾਹਦਾ ਪਿਆਰ ਆ ਮੈਂ ਤਾਂ ਇਹ ਪਿਆਰ ਨੂੰ ਅੱਜ ਤੱਕ ਸਮਝ ਨਹੀਂ ਸਕਿਆ ਇਹ ਪਿਆਰ ਹੋਣਾ ਚਾਹੀਦਾ ਪਰਮਾਤਮਾ ਨਾਲ ਕੁਦਰਤ ਨਾਲ ਮਾਂ ਪਿਓ ਦੇ ਨਾਲ ਪਿਆਰ ਹੋਣਾ ਚਾਹੀਦਾ ਆ ਪਤਾ ਨਹੀਂ ਕਾਦਾ ਪਿਆਰ ਹੈ ਜਿਹੜਾ ਕਿ ਇੱਕ ਦੂਜੇ ਦੇ ਘਰ ਖਰਾਬ ਕਰਕੇ ਇੱਕ ਦੂਸਰੇ ਦੇ ਪਰਿਵਾਰ ਖਰਾਬ ਕਰਕੇ ਇਹ ਕਾਦਾ ਪਿਆਰ ਹੈ ਪਿੱਛੇ ਸਾਰਾ ਪਰਿਵਾਰ ਰੁਲ ਜਾਂਦਾ ਬੱਚੇ ਰੁਲ ਜਾਂਦੇ ਨੇ ਇਹ ਪਤਾ ਨਹੀਂ ਕਾਦਾ ਪਿਆਰ ਹੈ ਮਣਾ ਮੂਹੇ ਪੈਸਾ ਇੱਕ ਦੂਸਰੇ ਨੂੰ ਲਟਾਈ ਜਾਂਦੇ ਨੇ ਇਹ ਪਤਾ ਨਹੀਂ ਮੈਨੂੰ ਸਮਝ ਨਹੀਂ ਇਹ ਕਾਦਾ ਪਿਆਰ ਹੈ ਅੱਜ ਜ਼ਿਕਰ ਮੇਰੀ ਮੈਨੂੰ ਲੱਗਦਾ ਵੀ ਮੈਥੋਂ ਹੋ ਸਕਦਾ ਮੈਥੋਂ ਬੜੀਆਂ ਮੈਂ ਜਦੋਂ ਮੇਰਾ ਛੋਟੀ ਉਮਰ ਸੀ ਬਚਪਨ ਦੇ ਵਿੱਚ ਜਦੋਂ ਜਵਾਨੀ ਚੜਦੇ ਚੜਦੇ ਆ ਕਾਲਜ जो तो पढ़ते ਹੁੰਦੇ जो ਜਦੋਂ ਬਾਹਰ ਜਾਂਦੇ ਹੁੰਦੇ ਹੁੰਦੇ ਹੋ ਜਾਂਦੇ ਨੇ ਮੇਰੀ ਉਮਰ ਉਮਰ ਮੇਰੀ ਬਾਵਾ ਹੋ ਗਈ ਹਰ ਇੱਕ ਪਿੰਡ ਦੇ ਵਿੱਚ ਕਹਿੰਦੇ ਨੇਗੇ ਤੇਰਾ ਬਿੱਤੂ ਵਿਆਹ ਕਰਾ ਲੈ ਤੂੰ ਵਿਆਹ ਭਾਈ ਆਰਥਿਕ ਹਾਲਾਤ ਮਾੜੇ ਸੀਗੇ ਹੁਣ ਆਰਥਿਕ ਹਾਲਾਤ ਸੁਧਰੇ ਨੇਗੇ ਦੇਖ ਕੇ ਸੋਚ ਸਮਝ ਕੇ ਵਿਆਹ ਕਰਾਵਾਂਗੇ ਇਹ ਨਹੀਂ ਹੈਗਾ ਵੀ ਜੇ ਕਿਸੇ ਦੀ ਧੀ ਪੈਣ ਨੂੰ ਵਿਆਹ ਲੱਤਾ ਕੱਲ ਨੂੰ ਉਹਨੂੰ ਵਿਆਹ ਕੇ ਵਿਆਹ ਕੇ ਕੀ ਕਰਦੇ ਨੇ ਵਿਆਹ ਤੋਂ ਬਾਅਦ ਤਲਾਕ ਕਰ ਲਓ ਜੀ ਤੇਰੀ ਮੇਰੀ ਬੰਦੀ ਨਹੀਂ ਹੈਗੀ ਤੂੰ ਆਪਣੇ ਇੱਕ ਨਾ ਹੋਰ ਬਾਹਰ ਗੱਲ ਚੱਲਦੀ ਹੈ ਬਾਹਰ ਦੇ ਦੇ ਵਿੱਚ ਮੇਰੇ ਮੁੰਡੇ ਮਿੱਤਰਾਂ ਨਾਲ ਭਰਾਵਾਂ ਨਾਲ ਗੱਲ ਹੁੰਦੀਆਂ ਹੁੰਦੀਆਂ ਹੈ ਉਹ ਕੁੜੀਆਂ ਮੁੰਡੇ ਪਤਾ ਆਫ ਨੂੰ ਇੱਕ ਦੂਸਰੇ ਨੂੰ ਕੀ ਕਹਿੰਦੇ ਨੇ ਉਹ ਗੱਲ ਕਹਿੰਦੇ ਨੇ ਬਸ ਹੁਣ ਤੇਰੀ ਮੇਰੀ ਜਿਹੜੀ ਆਪਣੀ ਆਪਾਂ ਨੂੰ ਇੱਕ ਦੂਸਰੇ ਤੋਂ ਅਲੱਗ ਹੋ ਜਾਣਾ ਚਾਹੀਦਾ ਉਹ ਪਤਾ ਨਹੀਂ ਇੰਗਲਿਸ਼ ਦੇ ਵਿੱਚ ਉਹਨੂੰ ਜੋ ਲੱਗ ਹੋਣਾ ਚਾਹੀਦਾ ਹੋ ਜਾਣਾ ਚਾਹੀਦਾ ਆਪਾਂ ਲੱਗ ਰਹਿ ਲਾਂਗੇ ਇਹ ਕਾਹਦੀਆਂ ਲੱਗ ਰਹਿਣ ਵਾਲੀਆਂ ਗੱਲਾਂ ਹੋਈਆਂ ਜਦੋਂ ਗੁਰੂ ਘਰ ਜਾਂ ਕਿਸੇ ਮੰਦਿਰ ਮਸਜਿਦ ਤੇ ਜਾ ਕੇ ਲਾਵਾ ਫੇਰੇ ਲੈ ਲੇ ਫਿਰ ਲੱਗ ਹੋਣ ਵਾਲਾ ਕਾਹਦਾ ਕਾਰਨ ਹੋਇਆ ਪਹਿਲਾਂ ਤਾਂ ਜਰਨੀਆਂ ਸੱਤੀ ਤਿੱਕਰ ਹੋ ਜਾਂਦੀਆਂ ਬੰਦੇ ਨਾਲ ਯਾਰ ਵੀ ਸੱਤੀ ਤਿੱਕਰ ਹੋ ਜਾਂਦੀ ਸੱਤੀ ਪ੍ਰਥਾ ਸੀਗੀ ਚਲੋ ਸਾਡੇ ਗੁਰੂ ਸਾਹਿਬਾਨਾਂ ਨੇ ਉਹ ਸੱਤੀ ਪ੍ਰਥਾ ਨੂੰ ਖਤਮ ਕੀਤਾ ਉਹ ਤਾਂ ਇੱਕ ਪ੍ਰਥਾ ਮਾੜੀ ਸੀਗੀ ਪਰ ਇੱਕ ਆਦੀ ਗੱਲ ਹੋਈ ਜਦੋਂ ਕਿਸੇ ਨਾਲ ਬੰਦੇ ਨਾਲ ਵਿਆਹ ਕਰਾ ਕੇ ਚਲੋ ਜੀ ਤੇਰੀ ਮੇਰੀ ਬੰਦ ਦੀ ਹੁਣ ਆਪਾਂ ਨੂੰ ਅਲੱਗ ਹੋ ਜਾਣਾ ਚਾਹੀਦਾ ਉਹ ਇੱਕ ਅੰਗਰੇਜ਼ੀ ਦਾ ਬਾਰਡ ਜਾਂ ਬੋਲਦੇ ਹੁੰਦੇ ਨੇ ਮੈਨੂੰ ਮੁੰਡੇ ਦੱਸਦੇ ਹੁੰਦੇ ਨੇ ਕਹਿੰਦੇ ਇੱਧਰ ਬਈ ਸਾਡੇ ਇਹ ਹਾਲਾਤ ਆ ਕਹਿੰਦਾ ਵੀ ਕਹਿੰਦੇ ਨੇ ਆਪਾਂ ਨੂੰ ਕਿਧਰੋਂ ਅਲੱਗ ਲੈ ਜਾਣਾ ਚਾਹੀਦਾ ਇਹ ਸਾਰੇ ਜਿਹੜੇ ਰਿਸ਼ਤੇ ਨੇਗੇ ਅਸੀਂ ਮੈਂ ਇਹ ਗੱਲ ਦੇਖੀ ਵੀ ਮੈਂ ਕਹਾਂ ਇਹ ਮੁੱਦੇ ਤੇ ਯਾਰ ਬੋਲਾਂਗੇ ਜੋਨ ਬਾਅਦ ਦੇਖਦਾ ਲੱਖੇ ਕੋਲੇ ਜਾ ਕੇ ਕਿਉਂਕਿ ਹੁਣ ਮੈਨੂੰ ਲੱਗਦਾ ਇੱਕ ਦੋ ਤਾਂ ਮੇਰੇ ਕੋਲੇ ਰੋਜ਼ ਪਿੰਡ ਇਹ ਜੇ ਕੇਸ ਆ ਜਾਂਦੇ ਨੇਗੇ ਇੱਕ ਦੋ ਤਾਂ ਇਹ ਜੇ ਬੰਦੇ ਰੋਜ਼ ਮੇਰੇ ਕੋਲੇ ਆ ਜਾਂਦੇ ਨੇਗੇ ਵੀ ਭਾਈ ਤੂੰ ਆ ਹੱਲ ਕਰ ਉਹ ਕਰ ਉਹਦੇ ਕੋਲ ਤਾਂ ਪਤਾ ਨਹੀਂ ਕਿੰਨੇ ਕੇ ਜਾਣੇ ਬੈਠੇ ਰਹਿੰਦੇ ਨੇਗੇ ਇਹ ਸਭ ਤੋਂ ਵੱਧ ਕੇਸ ਆ ਰਹੇ ਨੇ ਇਹਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਮੁੰਡੇ ਕੁੜੀਆਂ ਨੂੰ ਭਾਈ ਸਭ ਤੋਂ ਪਹਿਲਾਂ ਤਾਂ ਜਿਹੜਾ ਵਿਆਹ ਹੈ ਵਿਆਹ ਦੇਖ ਕੇ ਕਰਵਾਉਣਾ ਚਾਹੀਦਾ ਜੇ थोड़ी ਮੰਨ ਕੇ ਚੱਲ ਕੋਈ ਪਿਆਰ ਮੁਹੱਬਤ ਵਾਲੀ ਕਿਤੇ ਗੱਲ ਚੱਲਦੀ ਹੈ ਤਾਂ ਉਹਨੂੰ ਪਰਿਵਾਰਾਂ ਤੱਕਰ ਗੱਲ ਨੂੰ ਲੈ चाहिए ਚਾਹੀਦਾ ਪਰਿਵਾਰਾਂ ਤੱਕਰ ਜਦੋਂ ਤੁਸੀਂ ਗੱਲ ਨੂੰ ਲੈ ਜਾਓਗੇ ਪਰਿਵਾਰਾਂ ਤੱਕਰ ਫਿਰ ਜਦੋਂ ਤੁਹਾਡੇ ਆਪਸ ਵਿੱਚ ਤੁਹਾਡੀ ਕੋਈ ਲੱਗਦਾ ਕਿ ਦੂਸਰੋਂ ਚੰਗੇ ਲੱਗਦੇ ਹੋ ਜੇ ਤੁਸੀਂ ਉਹ ਵਿਆਹ ਕਰਾ ਰਹੇ ਹੋ ਮਾਪਿਆਂ ਨੂੰ ਸਹਿਮਤ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਭਾਈ ਤੁਸੀਂ ਮਾਪਿਆਂ ਕੋਲੇ ਗੱਲ ਕਰੋਗੇ ਮਾਪਿਆਂ ਨੂੰ ਸਹਿਮਤ ਕਰ ਲਓਗੇ ਦੱਸੋ ਵੀ ਭਾਈ ਆਹ ਕੁੜੀ ਆਹ ਪਰਿਵਾਰ ਦੀ ਕੁੜੀ ਹੈ ਆਪਦੇ ਮੁੰਡਾ ਆਪਦੇ ਭਾਈ ਆਪਦੇ ਪਰਿਵਾਰ ਫਿਰ ਉਹਦੇ ਵਿੱਚ ਰਿਸ਼ਤੇਦਾਰ ਕੋਈ ਰਲਾ ਕੇ ਫਿਰ ਰਿਸ਼ਤਾ ਲੈਤਾ ਜਾਵੇ ਕੁੜੀ ਵਾਲੇ ਮੁੰਡੇ ਦੇ ਘਰੇ ਪਹੁੰਚ ਭੇਜਣ ਕੁੜੀ ਵਾਲੇ ਇੱਕ ਗੱਲ ਜ਼ਰੂਰ ਪਤਾ ਕਰਨ ਹਰ ਇੱਕ ਤਾਂ ਮੈਂ ਕਹਿਣਾ ਚਾਹਣਾ ਜਿਸ ਨੇ ਵੀ ਆਪ ਧੀ ਭੈਣ ਦਾ ਰਿਸ਼ਤਾ ਕਰਨਾ ਜ਼ਮੀਨ ਜਾਇਦਾਦ ਸਾਰਾ ਕੁਝ ਬਾਅਦ ਚ ਦੇਖ ਲਿਆ ਕਰੋ ਸਭ ਤੋਂ ਪਹਿਲਾਂ ਮੁੰਡੇ ਦੀ ਕੁਆਲਿਟੀ ਦੇਖੋ ਕੀ ਹੈ ਵੀ ਮੁੰਡਾ ਨਸ਼ੇ ਪੱਤੇ ਤਾਂ ਨਹੀਂ ਕਰਦਾ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਦੇ ਵਿੱਚ ਸਮੱਸਿਆ ਨਸ਼ੇ ਦੀ ਵੀ ਮੁੰਡਾ ਕੋਈ ਨਸ਼ੇ ਤਾਂ ਨਹੀਂ ਕਰਦਾ ਮੁੰਡਾ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਜ਼ਮੀਨ ਜਾਇਦਾਦ ਘੱਟ ਚੱਲੂ ਹੋਊਗੀ ਪੜਿਆ ਲਿਖਿਆ ਵੀ ਹੋ ਸਕਦਾ ਵੀ ਘੱਟ ਚੱਲ ਜੂ ਪਰ ਸਭ ਤੋਂ ਵੱਡੀ ਗੱਲ ਹੈ ਕਿ ਨਸ਼ਾ ਦਾ ਜਿਹੜਾ ਮੁੱਦਾ ਚਾਹੇ ਤੁਹਾਡੇ ਕੋਲੇ 100-100 ਕਿੱਲਿਆਂ 50-50 ਕਿੱਲੇ ਵੇਚ ਕੇ ਖਾ ਗਏ ਜਿਨ੍ਹਾਂ ਕੋਲੇ ਜ਼ਮੀਨਾਂ ਸੀਗਾ ਜ਼ਮੀਨਾਂ 'ਤੇ ਰਿਸ਼ਤੇ ਕਰੇ ਸੀਗੇ ਜਿਹੜਾ ਬੰਦਾ ਨਸ਼ੇ ਕਰਦੇ ਸੀਗੇ ਜਿਹੜੇ ਨਸ਼ੇ ਵਾਲੇ ਇੰਨੇ-ਇੰਨੇ ਵੇਚ ਕੇ ਖਾ ਗਏ ਜਿਹੜੇ ਭਾਈ ਚੰਗੇ ਮੁੰਡੇ ਸੀ ਕੰਮਕਾਰਾਂ ਵਾਲੇ ਮੁੰਡੇ ਮੁੰਡੇ ਉਹਨਾਂ ਨੇ 2-2 ਕਿੱਲਾਂ ਤੋਂ 10-10 20-20 ਕਿੱਲੇ ਵੀ ਬਣਾ ਲਏ ਜਾਂ ਆਪਣੇ ਕਾਰੋਬਾਰ ਵੀ ਖੋਲ੍ਹ ਜਾਂ ਆਪਣੀਆਂ ਨੌਕਰੀਆਂ ਵੀ ਖੋਲ੍ਹ ਜਾਂ ਮਜ਼ਦੂਰਾਂ ਦੇ ਧੀ ਪੁੱਤਾਂ ਦੀ ਗੱਲ ਕਰਾਂ ਮੈਂ ਕਿਸਾਨਾਂ ਦੇ ਹੁਣ ਗੱਲ ਇਹ ਹੈ ਵੀ ਜਿਹੜਾ ਨਸ਼ਾ ਪੱਤਾ ਵਾਲਾ ਉੱਥੀ ਰਹਿੰਦਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਜ਼ਰੂਰ ਦੇਖ ਲਿਆ ਕਰੋ ਹਨਾ ਤੇ ਦੂਜੀ ਜਿਹੜੀ ਮੈਂ ਗੱਲ ਇਹ ਕਰਨ ਕਹਿਣਾ ਚਾਹਣਾ ਵੀ ਭਾਈ ਸਭ ਤੋਂ ਵੱਡਾ ਸਾਰੇ ਚੀਜ਼ਾਂ ਦੀ ਜੜ੍ਹ ਇਹ ਹੈ ਕਿ ਜਿਹੜੇ ਘਰਾਂ ਦੇ ਵਿੱਚ ਕਲੇਸ਼ ਪੈ ਰਹੇ ਨੇ ਇੱਕੋ ਹੀ ਗੱਲ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਘਰਾਂ ਦੇ ਵਿੱਚ ਮੁੰਡੇ ਕੁੜੀਆਂ ਦੇ ਕਲੇਸ਼ ਇਸ ਕਰਕੇ ਪੈ ਰਹੇ ਨੇਗੇ ਕਿ ਕੁੜੀਆਂ ਭਾਈ ਚਾਹੁੰਦੀਆਂ ਨੇ ਕਿ ਸਾਨੂੰ ਮੁੰਡੇ ਚਾਹੁੰਦੇ ਨੇ ਕਿ ਸਾਨੂੰ ਫਣ ਛਣ ਹੋਵੇ ਕਲੱਬਾਂ ਦੇ ਵਿੱਚ ਨੱਚਣਾ ਹੋਵੇ ਚੰਗੀ ਚੰਗੀ ਫਣ ਛਣ ਦੀ ਜ਼ਿੰਦਗੀ ਹੋਵੇ ਚੰਗਾ ਖਾਣਾ ਤੇ ਆ ਸਾਡੀ ਜਿਹੜੀ ਚੀਜ਼ ਆ ਇਹ ਚੀਜ਼ਾਂ ਹੋਣ ਤੇ ਕੋਈ ਵੀ ਬੰਦਾ ਕਿਸੇ ਗਰਬਾਣੀ ਨਾਲ ਜੁੜਕਣੀ ਰਾਜੀ ਕੋਈ ਵੀ ਗੁਰੂ ਘਰ ਨਾਲ ਜੁੜਕੀ ਨਹੀਂ ਰਾਜੀ ਗੁਰੂ ਘਰ ਤੋਂ ਗੁਰਬਾਣੀ ਤੁਸੀਂ ਟੁੱਟ ਗਏ ਅਸੀਂ ਕੋਈ ਜੇ ਕੋਈ ਹਿੰਦੂ ਭਰਾ ਹੈ ਸਾਡਾ ਉਹ ਮੰਦਰਾਂ ਦੇ ਨਾਲੋਂ ਉਹ ਆਪਣੇ ਉਸ ਧਰਮ ਦੇ ਨਾਲੋਂ ਟੁੱਟ ਗਏ ਕੋਈ ਉਸ ਅਸੀਂ ਜਿਹੜਾ ਧਾਰਮਿਕ ਖਿੱਤੇ ਨਾਲੋਂ ਗੁਰੂਆਂ ਦੀ ਗੁਰੂਆਂ ਪੀਰਾਂ ਦੀ ਜਿਹੜੀ ਸਾਡੀ ਅਸੀਂ ਉਸ ਦੇ ਨਾਲੋਂ ਟੁੱਟ ਗਏ ਤਾਂ ਇਹ ਜਿਹੜੇ ਸਭ ਤੋਂ ਵੱਧ ਪ੍ਰਮਾਤਮਾ ਨੂੰ ਕਹਿਣ ਦਾ ਭਾਵੇਂ ਇਹ ਕੁੱਲ ਮਿਲਾ ਕੇ ਸਾਰੇ ਰਸਤੇ ਪ੍ਰਮਾਤਮਾ ਨੂੰ ਜਾਂਦੇ ਨੇ ਕਿ ਅਸੀਂ ਪ੍ਰਮਾਤਮਾ ਨਾਲ ਟੁੱਟ ਗਏ ਅਸੀਂ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹਰ ਇੱਕ ਦੇ ਮਨ ਦੇ ਵਿੱਚ ਇਹੀ ਹਸਤਾਈ ਪਿਆ ਕਾਮ क्रोध लोभ मोह माया हंकार निंद्या चुगली ये सारे दमाग के बीच चीज चल रही है ਤਾਂ ਜਿਹੜੀਆਂ ਸਭ ਤੋਂ ਵੱਧ ਲੜਾਈਆਂ ਹੋ ਰਹੀਆਂ ਨੇ ਤਾਂ ਜਿਹੜੇ ਸਭ ਤੋਂ ਵੱਧ ਕਲੇਸ਼ ਹੋ ਰਹੇ ਨੇ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਸਾਨੂੰ ਆਪਣੇ ਸਿਧਾਂਤ ਨਾਲ ਆਪਣੀ ਬਾਣੀ ਨਾਲ ਉਸ ਨਾਲ ਜੁੜਨਾ ਗੁਰੂ ਘਰ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੰਨਾ ਟਾਈਮ ਤੁਸੀਂ ਗੁਰਬਾਣੀ ਨਾਲ ਨਹੀਂ ਜੁੜੋਗੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨਾਲ ਨਹੀਂ ਜੁੜੋਗੇ ਜੋ ਤੁਸੀਂ ਜੁੜ ਗਏ ਤੁਹਾਡੇ ਅੰਦਰੋਂ ਆਟੋਮੈਟਿਕ ਅਨਸਾਨੀਅਤ ਪੈਦਾ ਹੋ ਜਾਣੀ ਹੈ ਤੁਹਾਡੇ ਘਰਾਂ ਦੇ ਵਿੱਚੋਂ ਕਲੇਸ਼ ਦੂਰ ਹੋ ਜਾਣੇ ਨੇ ਤੁਹਾਡੇ ਘਰਾਂ ਦੇ ਵਿੱਚੋਂ ਦੁੱਖ ਦੂਰ ਹੋ ਜਾਣੇ ਨੇ ਤੁਸੀਂ ਆਪਸ ਵਿੱਚ ਭਾਈਚਾਰਾ ਪ੍ਰੇਮ ਪਿਆਰ ਜਿਹੜਾ थोड़े आप ਦੇ ਵਿੱਚ ਰਿਸ਼ਤੇ ਟੁੱਟ ਰਹੇ ਨੇ ਤਾਂ ਤੁਹਾਡੇ ਰਿਸ਼ਤੇ ਬਚ ਸਕਦੇ ਨੇ ਸਾਰਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ